ਸਤਿ ਸ੍ਰੀ ਅਕਾਲ मैं ਮੈਂ ਤੁਹਾਡਾ ਸੁਰਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਖਬਰ ਜੀ ਹਾਂ ਕਬੱਡੀ ਤੇ ਇੱਕ ਵਾਰ ਫਿਰ ਹੋਇਆ ਹਮਲਾ ਦੋਸਤੋ ਦੇਰ ਰਾਤ ਇੱਕ ਹੋਰ ਦੁਖਦਾਈ ਘਟਨਾ ਸਾਹਮਣੇ ਆਈ ਹੈ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਮਣੇ ਦੀ ਇੱਕ ਮਾਰਕੀਟ ਦੀ ਦੱਸੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਇੱਕ जिला ਪਟਿਆਲਾ ਦੇ ਪਿੰਡ ਦੌਣ ਕਲਾਂ ਦਾ ਕਬੱਡੀ ਕਲੱਬ ਦਾ ਪ੍ਰਧਾਨ ਤਰਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਹੋਏ ਹੋਏ ਕੋਈ ਹੋਏ ਹੋਏ ਯਾਰ ਗੋਲੀਆਂ ਚੱਲ ਗਈਆਂ ਓਏ ਗੋਲੀਆਂ ਹੋਏ ਹੋਏ ਗੋਲੀਆਂ ਚੱਲ ਗਈਆਂ ਪਿਕੂ ਯਾਰ ਆਦਾ देखी ਹਏ ਦੇਖੀ जाने ਰਹੇ ਪਿੰਡ ਆ ਬਟਰਾ ਹਏ ਮਰ ਜਾਨੇ ਹਏ ਕੋਈ